ਇਹੜਾ ਪਾਣੀ ਹਾਂਜੀ ਆ ਪਾਣੀ ਲੋਕਾਂ ਦੇ ਸੀਵਰੇਜ ਵਿੱਚ ਜੇ ਰੱਖਿਆ ਹੈ ਸਾਰਾ ਇਹ ਜੀ ਟਿਕਾਣੇ ਦੇ ਅੰਦਰ ਆਉਂਦੇ ਆ ਤੇ ਪ੍ਰੋਬਲਮ ਆ ਗਈ ਲੁਕਾਨ ਦੇ ਦਾ ਪਾਣੀ ਆ ਸਾਰਾ ਐ ਨੀ ਆਮ ਉਹਦਾ ਬਰਖਾਤੀ ਪਾਣੀ ਸੀਵਰੇਜ ਦਾ ਪਾਣੀ ਪਾਣੀ ਪਾਣੀ ਪਾਣੀ ਆ ਇਹ ਸਾਰਿਆਂ ਨੇ ਕਪ ਦੇ ਸੀਵਰੇਜ ਵਿੱਚ ਗਰੇ ਹੋਏ ਨਾਲੇ ਦੇ ਵਿੱਚ ਤੇ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਇਹਦੇ ਤੋਂ ਮੁਸ਼ਕਲ ਬਹੁਤ ਆ ਰਹੀ ਸਾਰਾ ਪਾਣੀ ਮੂੜਿਆ ਆ ਕੇ ਪਾਣੀ ਦੁਕਾਨਾਂ ਦੇ ਚਾਰ ਕੋਟਾਂ ਕੋਈ ਦੁਕਾਨ ਤੇ ਗਾੜ ਨਹੀਂ ਚੱਲਦਾ ਹੁਗਾ ਗਰਾਉਂਡ ਸਭ ਤੋਂ ਵੱਡੀ ਇਹ ਹੀ ਹੈ ਤੇ ਨਾਲ ਬਹੁਤ ਮਾਰੀ ਹੈ ਤੁਹਾਨੂੰ ਬਹੁਤ ਜ਼ਿਆਦਾ ਗਾਹਕਾਂ ਦਾ ਜਿੰਨਾ ਮੁਸ਼ਕਲ ਹੋ ਰਿਹਾ ਦੁਕਾਨਦਾਰਾਂ ਦਾ ਭਾਈ ਤੁਸੀਂ ਕੀ ਚਾਹੁੰਦੇ ਹੋ ਸਾਡਾ ਜਦ ਨਾਲਾ ਮਗਰੋਂ ਨਾਲੇ ਬੰਦ ਕਰਦੇ ਨਾ ਬਿਲਕੁਲ ਕਲੋਜ਼ ਕਰਦਾ ਹੈ ਉਹਦਾ ਸਾਰਾ ਪਾਣੀ ਇੱਥੇ ਉਹਦੇ ਕੋਲ ਆਵੇ ਹਾਂਜੀ ਹਾਂਜੀ ਇਹਦਾ ਪਾਣੀ ਹੈ ਕੀ ਇਹਦੇ ਨਾਲ ਕੀ ਪ੍ਰੋਬਲਮ ਕੀ ਆ ਰਹੀ ਹੈ ਇਹ 스멜 ਬਹੁਤ ਆਉਂਦੀ ਹੈ ਇਹਦੇ ਬਾਹਰ ਨਿਕਲ ਆਉਂਦਾ ਪਾਣੀ ਨਾਲਿਆਂ ਦਾ ਤੇ ਲੋਕਾਂ ਨੇ ਆਪਣੇ ਜਿਹੜੇ ਇੱਥੇ ਤੇ ਦੁਕਾਨਦਾਰ ਨੇ ਇਹਨਾਂ ਨੇ ਸਾਰਿਆਂ ਨੇ ਆਪਣੇ ਜਿਹੜੇ ਅੰਦਰ ਤੇ ਪਾਣੀ ਦੇ ਪਾਈਪ ਨੇ ਉਹ ਸਾਰੇ ਵਿੱਚ ਸੁੱਟੇ ਹੋਏ ਨੇ ਆਪਣੀ ਜ਼ਿੰਦਗੀ ਲਈ। ਉਹੀ ਗੰਦਗੀ ਦਾ ਕਿੱਥੇ ਵੀ ਪਾਈਪ ਨਾਲਾ ਬਲੌਕ ਹੋ ਚੁੱਕੇ ਤੇ ਅੱਗੇ ਵੀ ਨਾਲਾ ਬਲੌਕ ਹੈ। ਉਹਦੇ ਕਰਕੇ ਜਿਹੜਾ ਪਾਣੀ ਹੈਗਾ ਹੁਣ ਨਾਲੇ ਤੋਂ ਬਾਹਰ ਆ ਕੇ ਸੜਕਾਂ ਤੇ ਆਉਣ ਲੱਗਿਆ। ਉਹਦੇ ਤੁਹਾਨੂੰ ਕੀ ਮਸਲਾ ਇੱਥੇ ਕਸਟਮਰ ਪ੍ਰਭਾਵਿਤ ਹੁੰਦਾ ਜੀ ਉਹਨੂੰ ਤੁਰਨ ਲੱਗੀਆਂ ਪ੍ਰੋਬਲਮ ਹੁੰਦੀ ਹੈ ਸਭ ਤੋਂ ਪਹਿਲਾਂ ਸਵੇਰੇ ਅਸੀਂ ਜਦੋਂ ਆਉਂਦੇ ਆ ਸਾਨੂੰ ਸਫਾਈ ਕਰਨ ਦੀ ਦਿੱਕਤ ਆਉਂਦੀ ਆ। ਮੈਨੂੰ ਵੱਡੀ ਮਾਰਦੀ ਐ ਇਹੋ ਜਿਹੀ। ਜੰਮਾ ਤੁਹਾਡੇ ਕੰਮ ਕਰਦੇ। ਬਿਲਕੁਲ ਜੀ। ਇੱਕ ਸੁਧਿਤੀ ਕੁ ਗੱਲ ਚਾਹਨੇ ਸਰਕਾਰ ਤੋਂ। ਅਸੀਂ ਇਹ ਗੱਲ ਕਹਿੰਦੇ ਆ ਕਿ ਇੱਥੇ ਪਾਣੀ ਬੰਦ ਕਰਾ ਕੇ ਇਹ ਸਿਰਫ ਬਰਸਾਤ ਦੇ ਪਾਣੀ ਲਈ ਹੀ ਰੱਖਿਆ ਜਾਵੇ ਨਾਲੇ ਨੂੰ ਬਰਸਾਤ ਦੇ ਪਾਣੀ ਲਈ ਯੂਜ਼ ਕੀਤਾ ਜਾਵੇ। ਪਾਣੀ ਹੈ ਇਹ ਪਾਣੀ ਨਾਲ ਬਰੇ ਲੋਕਾਂ ਨੇ ਇਹਦੇ ਚ ਕਨੈਕਸ਼ਨ ਕਰੇ ਹੋਏ ਨੇ ਇਹ ਮੈਨੂੰ ਦੇਖਣਾ ਚਾਹੀਦਾ ਕਨੈਕਸ਼ਨ ਕਿਹੜਾ ਕਿਹੜਾ ਹੋਇਆ ਵਾ ਇਹ ਪਾਣੀ ਨਾਲ ਕੋ ਪੂਰਾ ਹਾਲ ਆ ਮੇਰੇ ਕਸਟਮਰਾਂ ਆਪਣੇ ਸਮੈਲ ਆ ਰਹੀ ਹੈ ਕਸਟਮਰ ਕਹਿਦਾ ਉਹ ਦੁੱਟ ਕੇ ਜਾ ਰਹੇ ਨੇ ਇਹ ਸਮੈਲ ਕਰਕੇ ਅੱਗੇ ਆਪਣਾ ਹੁਣ ਤੁਹਾਨੂੰ ਪਤਾ ਮਲੇਰੀਆ ਕਾਈ ਫੈਰ ਸ਼ੁਰੂ ਹੋਣ ਵਾਲਾ ਬਿਮਾਰੀਆਂ ਦਾ ਘਰ ਤੁਸੀਂ ਅੱਗੇ ਦੇਖ ਸਕਦੇ ਹੋ ਬਹੁਤ ਜ਼ਿਆਦਾ ਪੂਰਾ ਹਾਲ ਆ ਪੂਰਾ ਮੇਰੀ ਦੁਕਾਨ ਦੇ ਅੱਗੇ ਪਾਣੀ ਪਾਣੀ ਗੰਦਾ ਸਮੈਲ ਸਮੈਲ ਆ ਰਹੀ ਹੈ ਖੜਾ ਨਹੀਂ ਜਾਂਦਾ ਕਸਟਮਰਾਂ ਆਦੇ ਬਾਅਦ ਚ ਪਹਿਲਾਂ ਕਈ ਕਸਟਮਰਾਂ ਦਾ ਦੁਰਗੇ ਦੀ ਸਮੈਲ ਬਹੁਤ ਆ ਰਹੀ ਹੈ ਤਾਨੂੰ ਬਹੁਤ ਦਿੱਕਤ ਆ ਰਹੀ ਆ ਅਸੀਂ ਮਹਿਕਮੇ ਨੂੰ ਇਹੀ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਕਿ ਇਹਦਾ ਜਲਦੀ ਤੋਂ ਜਲਦੀ ਹੱਲਾ ਕਰਾਇਆ ਜਾਇਆ ਕਿ ਇਹ ਸਿਰਫ ਆਪਣਾ ਬਰਸਾਤੀ ਪਾਣੀ ਵਾਸਤੇ ਬਣਾਇਆ ਸੀ ਬਰਸਾਤੀ ਪਾਣੀ ਪਹਿਲਾਂ ਇਹਦੇ ਤੇ ਜਦੋਂ ਬਣਾਸੀਆਂ ਵਧੀਆਂ ਜਾਂਦਾ ਸੀਗਾ ਕੁਝ ਦਿਨਾਂ ਤੋਂ ਇਹ ਬੰਦੀ ਹੋ ਗਿਆ ਬਲੌਕ ਹੋ ਗਿਆ हां ਬਰਸਾਤੀ ਪਾਣੀ ਹੋ ਤਾਂ ਜਮਾ ਨਹੀਂ ਸਕਦਾ ਅਗੇ ਪੂਰੀ ਖੜੂਗਾ ਬਰਸਾਤ ਜਿੱਦਣ ਇੱਕ ਵੀ ਬਰਸਾਤ ਪੈ ਗਈ ਦਿੱਕਤ ਆਣੀ ਆ ਲੋਕਾਂ ਨੂੰ ਕਿ ਬਾਲਾ ਬੁਰਾ ਹਾਲ ਹੋ ਜਾਣਾ ਕਿਉਂਕਿ ਕੋਈ ਨਕਾਸੀ ਨਹੀਂ ਹੈਗੀ ਤੁਸੀਂ ਅੰਗੇ ਤੱਕ ਜਾ ਕੇ ਮੁਕਮਲ ਪਈ ਕੋਠੀ ਪੈਂਦੀ ਆ ਉੱਥੇ ਵੀ ਕਈਆਂ ਨੇ ਆਪਣਾ ਸਾਰਿਆਂ ਨੇ ਵਿਕੇ ਛੱਡਾਇਆ ਪਾਣੀ ਉੱਥੇ ਤਾਂ ਕਈ ਪਾਣੀ ਸੁੱਕਿਆ ਹੀ ਨਹੀਂ ਹੈਗਾ ਜ਼ਿੰਮੇਦਾਰ ਅਗੇ ਢਾਬਾ ਪੈਂਦਾ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਸਾਰਾ ਪਾਣੀ ਨਾਲ ਭਰਿਆ ਪਿਆ ਬਲੋਕ ਲੋਕਾਂ ਨੇ ਕਰੈਕਸ਼ਨ ਕਰ ਕਰ ਕੇ ਇਹਦੇ ਚ ਬੁਰਾ ਹਾਲ ਕਰਦਾ ਬਾਲਾ ਕੀ ਹਾਲ ਹੈ ਕਿ ਸੀਵਰੇਜ ਪਾਇਆ ਕੰਮ ਤੋਂ ਬਾਹਰ ਤੁਸੀਂ ਚਾਹੇ ਮੈਂ ਕਹਿੰਦਾ ਕਿ ਤੁਹਾਾਕ ਨੂੰ ਮੈਂ ਬੇਨਤੀ ਕਰਦਾ ਚੈੱਕ ਕਰਾਇਆ ਜਾਵੇ ਨਾਲਾ ਵੀ ਕਨੈਕਸ਼ਨ ਕਿਹਦੇ ਕਿਹਦੇ ਹੋਏ ਬਣ ਹਰੇਕ ਨੇ ਕਨੈਕਸ਼ਨ ਇਹਦੇ ਈ ਗੇਲ ਦਾ ਗੰਦਾ ਪਾਣੀ ਇਹਦੇ ਚ ਕੀ ਗੰਦਾ ਪਾਣੀ ਆਪਾਂ ਗੇਲ ਨਹੀਂ ਸਕਦੇ ਇਹਦੇ ਚ ਲੋਕਾਂ ਨੇ ਗੰਦਾ ਪਾਣੀ ਦਸੂੜੀਆਂ ਦਾ ਪਾਣੀ ਇਹਦੇ ਚ ਗੇਲ ਕਰਦਾ ਬਣਾਇਆ ਹੋਇਆ ਬਰਸਾਤੀ ਵਾਸਤੇ ਲੋਕਾਂ ਨੇ ਸੀਵਰੇਜ ਦਾ ਬਣੀ ਏ ਆਣੇ ਜਾਣੇ ਨੂੰ 스멜 ਬਹੁਤ ਮਾਰ ਰਹੀ ਆ ਇਹ ਦੁਕਾਨਾਂ ਵਾਲਿਆਂ ਦੇ ਵਿੱਚ ਆਪਣਾ ਫੇਵਰੇਟਾ ਬਣ ਗਿਆ ਹੋਇਆ ਜੀ ਤੇ ਸਰਕਾਰ ਨੇ ਪਾਣੀ ਹੈ ਪਾਣੀ ਦਾ ਆ ਲੇਕਿਨ ਇਹਨਾਂ ਨੇ ਸੀਵਰੇਜ ਦਾ ਆ ਰਹੀ ਹੈ ਤੁਮਰੇ ਆਣੇ ਤੁਰਨੇ ਵਾਲੇ ਨੂੰ ਮੁਸ਼ਕਲ ਮਾਰਦੀ ਪਾਣੀ ਦੀ ਸਾਰੇ ਦੁਕਾਨਾਂ ਦੇ ਵਾਲਿਆਂ ਨੂੰ ਵੀ ਔਖੀ ਹੋ ਰਹੀ ਸਾਰੇ ਬੰਦਿਆਂ ਨੂੰ ਇਹ ਫੂ ਮੂਵੀ ਮਤਲਬ ਸਾਡੇ ਗਾਹ ਦਾ ਆਨੇ ਮੈ ਪ੍ਰੋਮ ਹੋ ਰਹੀ ਹੈ ਜੀ ਗੰਦਾ ਪਾਣੀ ਆ ਉੱਤੇ ਜੇ ਆਇਆ ਰਿਹਾ ਬੰਦੇ ਨੂੰ ਤੇ ਤੁਸੀਂ ਕੀ ਕਰਿਆ ਮਤਲਬ ਵਿਚਾਰ ਚ ਕਰਦੇ ਸਰਕਾਰ ਤੋਂ ਅਸੀਂ ਕਹਿੰਦੇ ਆ ਵੀ ਬੰਦ ਹੋ ओके। ਜੀ ਪਾਣੀ ਤੋਂ ਕੀ ਪ੍ਰੋਬਲਮ ਆ ਰਹੀ ਤੁਹਾਨੂੰ ਇਹ? ਇਹ ਪਾਣੀ ਤੋਂ ਪ੍ਰੋਬਲਮ ਆ ਰਹੀ ਨੇ ਆਪਣੇ ਪੀਜੀ ਬਣਾਏ ਹੋਏ ਨੇ ਜੀ ਸਾਰਾ ਵੇਸਟ ਮਟੀਰੀਅਲ ਦਾ ਨੇ ਪਾਇਆ ਹੋਇਆ ਉਹਦੇ ਕਰਕੇ ਇਹ ਬਲੌਕ ਘਰ ਆ ਜੀ ਸਾਡੇ ਕੋਲ ਕਸਟਮਰ ਨਹੀਂ ਆ ਰਹੇ ਜੀ। ਬਿਮਾਰੀ ਜੇ ਸਾਨੂੰ ਨਹੀਂ ਹੋਊਗੀ ਤਾਂ ਕਿਸੇ ਆਸ ਪड़ोस वाले ਨੂੰ ਹੋਊਗੀ ਕਿਸੇ ਨੂੰ ਤਾਂ ਪ੍ਰੋਬਲਮ ਤਾਂ ਹੋਊਗੀ ਹੋਊਗੀ ਇਹ ਕੁੱਤੀ ਕੀ ਜਾਲ ਸਰਕਾਰ ਆਸੀ ਸਰਕਾਰ ਅੱਗੇ ਇਹ ਬਿਜਾਇਸ਼ ਕਰਨੇ ਜੰਨੇਗੀ ਇਹਨਾਂ ਲੋਕਾਂ ਦੇ ਜਿਨ੍ਹਾਂ ਨੇ ਨਜਾਇਜ਼ ਇਹ ਪਾਈਪ ਪਾਏ ਹੋਏ ਨੇ ਉਹਨਾਂ ਦੇ ਤੰਦ ਕੱッセ ਤੇ ਬਾਕੀ ਇਹਦੀ ਸਾਸਪਾਈ ਕਰਾਈ ਜਾਵੇ ਔਰ ਜਦ ਨਾਲਾ ਬੜਿਆ ਹੀ ਅਜੇ ਤੱਕ ਸਾਸਪਾਈ ਹੋਈ ਨਹੀਂ ਇਹ ਯੂਨੀਵਰਸਟੀ ਪੜ੍ਹੇ ਲਿਖੇ ਬੰਦਿਆਂ ਦੀ ਮਤਲਬ ਉਹ ਹੈ ਐ ਪੜ੍ਹੇ ਲਿਖੇ ਬੰਦੇ ਜਿ ਯੂਨੀਵਰਸਿਟੀ ਹੈ ਮੈਂ ਪੰਜਾਬ ਦੀ ਮੇਨ ਯੂਨੀਵਰਸਿਟੀ ਮਿਲਦੀ ਜਾਂਦੀ ਹੈ ਪਾਣੀ ਆ ਰਹੀ ਵਾਸਤੇ ਬਣਾਇਆ ਸੀ ਲੋਕਾਂ ਨੇ ਬਾਥਰੂਮ ਦਾ ਵੀ ਪਾਣੀ ਬਣਾ ਰੱਖਿਆ ਦਿੱਕਤ ਮੋੜ ਆ ਰਹੀ ਹੈ ਇਹ ਬਦਗੋ ਮਾਰਦੀ ਹੈ ਰੋਟੀ ਬਾਣੀ ਵੀ ਖਾਣੀ ਪੈਂਦਾ ਹੈ ਰਾਤ ਨੂੰ ਬੈਠਦੇ ਉਹ ਵੀ ਕਹਿੰਦੇ ਵੀ ਥੋੜਾ ਵੀ ਆ ਰਿਹਾ ਇਹ ਕਿਸੇ ਕਿਸ ਤਰ੍ਹਾਂ ਦਾ ਪ੍ਰਕਾਰ ਹੈ ਵੀ ਕੋਈ ਹਿੱਲਾ ਕਰੇ ਪਾਣੀ ਦਾ ਕੋਈ ਹਿੱਲਾ